ਸੋ ਜੀ ਪਾਇਆ ਤੁਹਾਨੂੰ ਨੰਬਰ ਲੋਟ ਕਰੋ ਇੱਕ ਇਹਦਾ ਇਹ ਤਾਂ ਟ੍ਰਾਂਸਫਰ ਕਰੋ ਇਮੀਡੀਏਟ ਇਹ ਪਬਲਿਕ ਦੀ ਡੀਲਿੰਗ ਤੇ ਲਾਇਕ ਹੀ ਨਹੀਂ ਬੰਦਾ ਤੁਹਾਡਾ ਫਰਕ ਨਹੀਂ ਪੈਂਦਾ ਜੇ ਰਜਿਸਟਰ ਸਾਹਿਬ ਨਹੀਂ ਆਏ ਤਾਂ ਜਿਨੇ ਆਏ ਨੇ ਰੈਵਿਊ ਦੇਣਾ ਇਹਨਾਂ ਨੇ ਆਪਾਂ ਨੂੰ ਰੈਵਿਊ ਦੇਣਾ ਕਿ ਨਹੀਂ ਦੇਣਾ ਤੇ ਜਿਹੜਾ ਤੁਹਾਨੂੰ ਰਿਸ਼ਵਤ ਦੇ ਦਵੇ ਉਹਨੂੰ ਤਾਂ ਫਿਰ ਇੱਧਰ ਬਿਠਾ ਕੇ ਚਾਹ ਕਾਫੀ ਬੁਲਾਣੇ ਹੋ ਤੇ ਬਾਕੀ ਇਹ ਇਹ ਜਿਹੜੇ ਪਿੰਡਾਂ ਗਵਣੇ ਇਹ ਲਿਖੋ ਇਹਨੂੰ ਸਪੈਂਡ ਕਰੋ ਯਾਰ ਇਹਨੂੰ ਲਿਖੋ ਇਹਦੇ ਬਾਰੇ ਮੈਂ ਨੋਟ ਬਣਾ ਕੇ ਭੇਜ ਦੇਵਾਂਗਾ ਤੁਹਾਡਾ ਕੋਈ ਫਰਜ਼ੀ ਬਲਦਾ ਜੀ ਅਸਾ ਤਸਦੀਕਰ ਸਾਹਿਬ ਹੈ ਦੀ ਤੁਸੀਂ ਆਏ ਦੇ ਬੰਦੇ ਨੂੰ ਲੁੱਕ ਕਰਨਾ ਤੁਹਾਡੀ ਕੋਈ ਜੀ ਬਗਾਰੀ ਬੈਠਾ ਹੈ ਤੂੰ ਅੰਦਰ ਸੱਜ ਕੇ ਬੈਠਾ ਹੈ ਤੁਸੀਂ ਭਾਈ ਸਾਹਿਬ ਵਿੰਦਰ ਸੱਜ ਕੇ ਬੈਠੇ ਹੋ ਤੁਹਾਨੂੰ ਨਹੀਂ ਪਤਾ ਮੈਂ ਆਇਆ ਹੋਇਆ ਸਾਰੀ ਜਨਤਾ ਇੱਥੇ ਬਾਹਰ ਖੜੀ ਹੈ ਤੁਸੀਂ ਡੀਸੀ ਲੱਗੇ ਹੋ ਯੋ ਕਥਾ ਲੱਗਿਆ ਕਿੰਨੇ ਅੱਧਾ ਘੰਟਾ ਹੋ ਮੈਨੂੰ ਇੱਥੇ ਬੈਠੇ ਨੂੰ ਸਾਡੇ ਮੂੰਹ ਨੂੰ ਖੂਨ ਲੱਗਿਆ ਬੰਦ ਇਹ ਬੰਦ ਕਰ ਦਿਓ ਪੁਰਾਣੀ ਡਿਮੈਸੀ ਪਾਰਟੀ ਦਾ ਖੂਨ ਅੱਜ ਕਿਲੀ ਦੁਨੀਆ ਤਰਸੀ ਪਈ ਆ ਖੜੇ ਆ ਆ ਬਜ਼ੁਰਗ ਇਸ ਕੋ 30 ਸਾਲ ਦੇ ਬਾਹਰ ਬੈਠੇ ਆ ਕੋਈ ਸ਼ਰਮ ਹੈ ਨਹੀਂ ਆਪਣੇ ਘਰੇ ਮਾਵਾ ਪੈਣੀ ਬਜ਼ੁਰਗ ਹੈ ਨਹੀਂ ਆਪਣੇ ਘਰੇ ਨਹੀਂ ਅਫਸਰ ਸਾਹਿਬ ਆਣਾ ਇਹਨਾਂ ਨੂੰ ਪਿਠਾਓ ਇੱਥੇ ਨਾ ਤੁਹਾਡਾ ਪਾਣੀ ਦਾ ਅਰੇਂਜਮੈਂਟ ਹੈ ਨਾ ਤੁਹਾਡਾ ਪੱਕੇ ਦਾ ਅਰੇਂਜਮੈਂਟ ਕਿਹੜਾ ਆ ਕਿੱਥੇ ਪਾਣੀ ਆ ਦਸਤੋ ਜੀ ਕਿੱਥੇ ਪਾਣੀ ਤੁਸੀਂ ਬੋਲਦੇ ਪਾਣੀ ਐਂ ਪਾਣੀ ਤਾਂ ਇਹਨਾਂ ਦਾ ਅੰਦਰ ਰੱਖਿਆ ਵਾ ਨਾ ਕੋਈ ਉਥੇ ਗਲਾਸ ਆ ਨਾ ਕੋਈ ਕੱਪ ਆ ਤੇ ਉਹ ਚੁੰਦਾ ਬਿਆ ਵੇ ਦੇਖੋ ਸਭ ਤੋਂ ਵੱਧ ਰੈਵਨਿਊ ਇਸ ਤਹਿਸੀਲ ਤੋਂ ਜਾਂਦਾ ਵੈਸਟ ਚੋਂ ਪਤਾ ਨਾ ਸਰਕਾਰ ਇਸ ਰੈਵਨਿਊ ਤੇ ਚੱਲ ਰਹੀ ਆ ਪਰ ਤੁਸੀਂ ਲੋਗ ਅਲਦਰ ਬਿਠਾ ਕੇ ਜਿਹੜੇ ਤੁਹਾਡੇ ਚਿਹਤੇ ਆ ਉਹਨਾਂ ਨੂੰ ਵੀ ਆਈਪੀ ਸੀਟ ਬੰਦ ਦਿੰਦੇ ਹੋ ਕੀ ਗੱਲ ਇਹ ਬੰਦੇ ਨਹੀਂ ਹੈਗੇ ਅਨਾਉਂਸਮੈਂਟ ਕਰੋ ਅੱਧੇ ਘੰਟੇ ਚੋਂ ਤਸੀਲਦਾਰ ਸਾਹਿਬ ਆ ਰਹੇ ਆ ਅਨਾਉਂਸਮੈਂਟ ਕਰੋ ਸਮਰਹਾਲੇ ਤੋਂ ਤਸੀਲਦਾਰ ਸਾਹਿਬ ਆ ਪਹਲੇ ਆ ਅੱਧੇ ਘੰਟੇ ਚ ਆ ਰਹੇ ਆ ਸਾਰੇ ਨੂੰ ਇਹਨਾਂ ਪ੍ਰੋਪਰ ਵੇਲੇ ਸ਼ੇਅਰ ਦਾ ਡਿਟੇਲ ਬਣਾਓ ਕਿਹੜੀ ਖੜੀ ਚਾਹੀਦੀ ਐ ਇੱਥੇ ਕੱਲ ਦਾ ਤਦੂ 4 4 ਕਰ ਚੁੱਕਿਆ ਮਿੱਤਰਾ ਵੇ ਤੇਰਾ ਕੌਨਟੈਕਟਰ ਜੇ ਨਹੀਂ ਜੇ ਨੰਬਰ ਦੀ ਤੁਸੀਂ ਫੋਨ ਨਹੀਂ ਚੱਕਣਾਗੇ ਦਾ ਸ਼ੁਰੂ ਕੱਲਰ ਤੇ ਚੈੱਕ ਕਰ ਲੋ ਕਿਹੜਾ ਬਿਜ਼ੀ ਹੋ ਗਏ ਹੋ ਇਹ ਚੱਲ ਰਿਹਾ ਹੈ ਉਹ ਇਹ ਨੰਬਰ ਇਹ ਸਸਪੈਂਡ ਕਰਾਉਣਾ ਨੋਟ ਕਰ ਹਾਂ 2 ਦਾ ਸਸਪੈਂਡ ਹੋਏਗਾ ਅੱਜ ਲਾਊਡ ਸਪੀਕਰ ਕਰੋ ਉੱਥੇ